ਕੁਝ ਖੱਟਣਗੇ ਪੈਸੇ ਤੇ ਕੁਝ ਵਪਾਰ ਖੱਟ ਕੇ ਜਾਣਗੇ ਯਾਰ ਹੁਣੀ ਤਾਂ ਦੁਨੀਆ ਤੋਂ ਬਸ ਯਾਰ ਖੱਟ ਕੇ ਜਾਣਗੇ ਉਹ ਕਾਮਯਾਬੀ ਦੀ ਮਿਹਨਤ ਦੇ ਵਿੱਚ ਬੀਜੀਆਂ ਸਾਡੇ ਕੋਲੇ ਟਾਈਮ ਕਿੱਥੇ ਐ ਖਾਰਾਂ ਦਾ ਯਾਰੀ ਦੇ ਵਿੱਚ ਵਾਦੇ ਕਾਟੇ ਗਿਣਦੇ ਹੈ ਨਹੀਂ ਲੋੜ ਪਈ ਤਾਂ ਜਦ ਵੀ ਦਾਤੇ ਲਾਵਾਂਗੇ ਲੇਟ ਹੋਏ ਆਂ ਵਾਦਾਏ ਪਰ ਹਰ ਦੇ ਨਹੀਂ ਹਿੱਸੇ ਆਉਂਦੀ ਦੁਨੀਆ ਜਿੱਤ ਕੇ ਜਾਵਾਂਗੇ ਲੋਕਾਂ ਦਾ ਕੰਮ ਸੜਨਾ ਲੋਕਾਂ ਦਾ ਕੰਮ साडे ਲਈ ਤਾਂ हर पल मौज बहारों ओ मेले जिन्ना कठे देख ली सिबिया च जिद्द दाणा पाणी मुक गया यारों दा जिद्द दाणा पाणी मुक गया यारों यार भी फक्कर में फकरे बंदे नहलता बहुतती बड़ी नहीं हाथ जोड़ के शुक्र करा उस मालिक दा पैसे पूसे वाली भी कोई कमी नहीं ओ सिरते छाहे गूडी बेबे ਕਿੱਦਾਂ ਮੁੱਲ ਮਹਿ ਮੋੜੂਆਂ ਨਾ ਦੇ ਪਿਆਰਾਂ ਦਾ ਓ ਮੇਲੇ ਦਿਨਾਂ ਕੱਟ ਦੇਖ ਲਈ ਸਿਵਾਂ ਚ ਜਿੱਤੇ ਦਾਣਾ ਪਾਣੀ ਮੁੱਕ ਗਿਆ ਯਾਰਾਂ ਦਾ ਜਿੱਤੇ ਦਾਣਾ ਪਾਣੀ ਮੁੱਕ ਗਿਆ ਲੱਡ ਕੇ ਅਸੀਂ ਵਿੱਚ ਪਰਦੇਸਾਂ ਬੈਠੇ ਆ ਚੁਗਦੇ ਫਿਰਦੇ ਉਹਦੀ ਚੋਗ ਖਲਾਰੀ ਨੂੰ ਗੁੱਜੇ ਉਹਦੇ ਪੇਦ ਤੇ ਉਹ ਯੋ ਜਾਣਦਾ ਏ ਉਹ ਚਿੱਤ ਕੋਈ ਨਾ ਸਕਿਆ ਦੁਨੀਆਦਾਰੀ ਨੂੰ ਮਿਹਨਤ ਕਸ਼ੀ ਕਰਦੇ ਹਾਸਲ ਮੰਜ਼ਲਾ ਨੂੰ دور کدے نہیں یہوندا بندے نکار ہاندا او میلے جنھا کٹ دیکھ لی سی ویاں چ جتھے داڑا پانی مک ਜਿਗਲ ਨੂੰ ਚਸਕਾ ਨਹੀਂ ਕੋਈ ਪੌਂਢਾ ਦਾ ਮੈਂ ਖਾਲੀ ਜਾਂਦੇ ਦੇਖੇ ਮਾਲਕਤਾ ਜਾਂਦੇ ਰੋਕ ਨਹੀਂ ਹੋਣੇ ਛਾਲ ਮਾਰ ਕੇ ਚੜ ਜਾਗੇ ਰੋਕ ਨਹੀਂ ਹੋਣੇ ਛਾਲ ਮਾਰ ਕੇ ਚੜ ਜਾਗੇ ਜੇ ਕਰਮਾਂ ਵਿੱਚ वडू वाले देखी अड़िए सुनके नी मो है शहर कूड़े दिलदार हांदा ओ मेले जिन्ना कठ देख ली सिव्या च जिते दाणा पानी मुक गया यार हांदा दा। पानी खटड़िया तेरी काट रडक दिया यारा होर कोई तंगी नहीं लगदी आ तेरे बिना तेरे यारा नु आज दुनियादारी चंगी नहीं लगदी चंगी नहीं लगदी